ਉਹਨੀਆਂ ਆਖਿਆ ਸੂਰਖਾ ਕੇ ਮਰ ਰਹੀ। ਸੋ ਉੱਥੇ ਮੈਨੂੰ ਮਾਮਾ ਕਹਿੰਦੀਆਂ ਕਹਿੰਦੀ ਆਪੋ ਨਾ 500 ਦੀ ਲੋੜ ਐ ਨਾ 1000 ਦੀ ਲੋੜ ਐ। ਹੱਥ ਬੰਨ੍ਹ ਦੀਆਂ ਅੱਗੇ ਸਾਡੇ ਜਵਾਬ ਹੀ ਵਿਚਾਲਾ। ਮੈਸਟਰ ਖਾਨ ਨੇ ਕਿਹਾ ਮੈਂ ਰਾਤ ਨੂੰ ਕੁੰਡੇ ਦੀ ਮੌਤ ਹੋ ਗਈ 50 ਉੱਥੇ ਦੀ ਗੱਲ ਐ। ਟੀਕਾ ਲਾ ਕੇ ਚੱਟੇ ਦਾ। ਮੈਂ ਪੁੱਛਿਆ ਮੈਂ ਕਿਹਾ ਭਾਈ ਚਿੱਟਾ ਕਿੰਨਾ ਕੁ ਮਿਲਦਾ ਪਿੰਡ 'ਚ? ਉਹ ਕਹਿੰਦੇ ਭਾਈ ਜਿਹੜੀ ਮਰਜ਼ੀ ਗਲੀ ਵੜ ਜਾ ਮਿਲ ਹੀ ਜਾਣਾ। ਚੌ ਪਿੰਡ ਵੱਡਾ ਪਿੰਡ ਆ ਮੈਂ ਗਿਆ ਪੁੱਛਿਆ ਕਿ ਨੇ 200 ਬੰਦਾ ਚਿੱਟਾ ਵੇਚੀ ਜਾਂਦਾ। ਇੱਕ ਮੰਜੀਤ ਕਰਨੋਂ ਦੀ ਔਰਤ ਆ ਕਹਿੰਦੇ ਬਾਈ ਸ਼ਰਾਂ ਆ ਵੇਚ ਦਿਆ ਪਿੰਡ ਚ ਲੈਣ ਲੱਗੀ ਹੁਣ ਜਾ ਕੇ ਦੇਖ ਲੋ ਨਾਲੇ ਪਿੰਡ ਚੌਕੀ ਵੀ ਹੈ ਕਿੰਨੇ ਮੁੰਡੇ ਤੁਸੀਂ ਮੇਰੀ ਦੇਖੀ ਹੋਣੀ ਮਹਾਰਾਜ ਪਿੰਡ ਦੇ ਦੋ ਸਕੇ ਭਰਾ ਇੱਕੋ ਰਾਤ ਕੇ ਮਰੇ ਘੁੰਮਣ ਦੇ ਮੈਂ ਹੁਣੀ ਬੈਠ ਕੇ ਆਇਆ ਹਾਂ ਪਿੰਡ 10 ਦਿਨ ਪਹਿਲਾਂ ਇੱਕ ਮੁੰਡੇ ਦੀ ਮੌਤ ਹੋਈ ਇੱਕ 10 ਮਹੀਨੇ ਪਹਿਲਾਂ ਮਰ ਗਿਆ ਦੋਨੇ ਚੱਟੇ ਨਾਲ ਮਰੇ ਉਹ ਮਾਮਕਾਰੀ ਰੋਂਦੀ ਹੈ ਕਹਿੰਦੀ ਹੈ ਕਹਿੰਦੀ ਪੁੱਤ ऐसे बंदे इकट्ठे हो के आ गए कि 1000 रुपया तेरी पेंशन बढ़ा देंगे कहनी मैं गल पेगी कि मैं सर्च मारना 1000 रुपया तू मेरी नूहा 25 24 साल दी उमर है तिन मेरे पोतियां ने 6मी मां है 6 बुढ़ियां बुढ़ंगा रहगियां बंदा इक भी करे नहीं दिया और ये हर पिंड दी और हर घर दी कहानी बांधी दस्सो केड़ी सरकार केड़े सियासतदान केड़े लीडर इस उस्ते गल करदे ने ਕਿ ਯਾਰ ਸਾਨੂੰ ਚੱਟਾ ਰੋਕਣਾ ਪੈਣਾ ਵੱਡੀ ਗੱਲ ਇਹ ਹੈ ਸਾਰੇ ਕਹਿ ਦਿੰਦੇ ਆ ਤੁਹਾਨੂੰ ਆ ਦੇਵਾਂਗੇ ਤੁਹਾਨੂੰ ਆ ਮੁਫਤ ਦੇਵਾਂਗੇ ਤੁਹਾਨੂੰ ਆ ਮੁਫਤ ਦੇਵਾਂਗੇ ਆਜੋ ਫਾਰਮ ਭਰਦੇ ਆ ਆਜੋ ਸਾਡੇ ਨਾਲ ਕਿੱਡਾ ਵੱਡਾ ਗੰਭੀਰ ਚੱਟਾ ਦਾ ਵਿਸ਼ਾ ਹੈ ਪਰ ਆਪਾਂ ਵੀ ਉੱਥੇ ਖੜੇ ਆ ਆਪਾਂ ਕਿਹੜਾ ਘੇਰ ਕੇ ਸਵਾਲ ਕਰਦੇ ਆ ਮੈਂ ਅੰਦਰ ਬੈਠਾ ਗੱਲ ਕਰਦਾ ਸੀ ਮੈਂ ਸੰਤਪਾਲ ਕਹਰੇ ਨੇ ਏਡੇ ਮੁੱਦੇ ਚੱਕੇ ਸੀ ਪੰਜਾਬ ਦੇ ਯੂਪੀਏ ਦਾ ਮਸਲਾ ਚੱਕਿਆ ਪੰਜਾਬ ਦੇ ਹੋਰ ਅਨੇਕਾਂ ਮਸਲੇ ਚੱਕੇ ਉਹ ਫੜ ਕੇ ਈੜੀ ਨੇ ਅੰਦਰ ਦਿੱਤਾ ਮਜੀਠਕੇ ਦੇ ਉੱਤੇ ਐਡਾ ਵੱਡਾ ਕੇਸ ਸੀ ਚਿੱਟੇ ਦਾ ਉਹਨੂੰ ਜਮਾਨਤ ਮਿਲ ਗਈ ਹਾਲਾਤ ਐ ਆ ਕੈਪਟਨ ਨੇ ਹੱਥਾਂ 'ਚ ਗੁਟਕਾ ਫੜ ਕੇ ਸੌਂ ਖਾਧੀਆਂ ਕਿ ਚਾਰ ਹਫ਼ਤਿਆਂ 'ਚ ਮੈਂ ਚਿੱਟਾ ਖਤਮ ਕਰ ਦੂੰਗਾ ਪਰ ਤੁਸੀਂ ਹਾਲਾਤ ਦੇਖ ਲਓ ਚੰਨੀ ਵੀ ਉਸ ਬਾਅਦ ਤਿੰਨ ਮਹੀਨੇ ਮੁੱਖ ਮੰਤਰੀ ਰਹਿ ਗਿਆ ਚਿੱਟਾ ਉਸ ਤੋਂ ਗੁਣਾ ਜਾਵੇ ਹੋ ਗਿਆ ਸਾਡੇ ਜਵਾਬ ਕੀ ਨਾ ਬੱਚੇ ਕਰਾਂ ਦੇ ਬਸ ਸਾਡੇ ਕੋਲੇ ਤਾਂ ਜੌਂਟਾ ਕਿਹਨੇ ਮਚਾਉਣੀਆਂ ਨੇ ਬਿਜਲੀ ਦੀਆਂ ਸਾਡੀ ਜਵਾਨੀ ਨਾ ਬਚੀ ਤਾਂ ਹਜ਼ਾਰ-ਹਜ਼ਾਰ ਦੇ 5-500 ਰੁਪਏ ਆ ਵੀ ਜਾਊਗਾ ਤੁਰ ਖਰਚ ਨਾਲ ਇਹਨਾਂ ਕੋਈ ਰਿਹਾ ਘਰੇ ਤੇ ਅਸੀਂ ਉਹ ਵੀ ਕੀ ਕਰਨਾ ਸਭ ਤੋਂ ਵੱਡਾ ਤੇ ਅਹਿਮ ਮੁੱਦਾ ਹੈ ਪਰ ਇਹਨੂੰ ਨਾ ਅਸੀਂ ਧਿਆਨ ਦਿੰਨੇ ਆ ਚਾਰ ਪੰਜ ਬੰਦਿਆਂ ਚੋਂ ਅਸੀਂ ਥੱਲੇ ਲੜਦੇ ਹੁੰਨੇ ਆ ਕੋਈ ਕੰਦਾ ਬਣੂ ਕੋਈ ਕੰਦਾ ਬਣੂ ਕੋਈ ਕੰਦਾ ਬਣੂ ਹੁਣ ਉਲਦੀ ਜਾਂਨੇ ਆ ਕਿਹੜਾ ਕਿੱਧਰ ਭੱਜ ਗਿਆ ਕਿਹੜਾ ਕਿੱਧਰ ਭੱਜ ਗਿਆ ਕਿਹੜੀ ਪਾਰਟੀ ਦੀ ਸਰਕਾਰ ਬਣੂ ਕੌਣ ਜਿੱਤੂ ਕੌਣ ਹਾਰੂ ਅਸਲ ਮੁੱਦਿਆਂ ਤੇ ਨਾ ਗੱਲ ਹੋ ਰਹੀ ਆ ਸਾਡੇ ਵੱਲੋਂ ਤੇ ਸਿਆਦ ਇਹਨਾਂ ਨੇ ਕਰਨੀ ਕੀ ਹੁੰਦੀ ਆ ਨੂੰ ਲੋੜ ਹੀ ਨਹੀਂ ਜੇ ਅਸਲ ਮੁੱਦਿਆਂ ਤੇ ਗੱਲ ਕਰਨਗੇ ਲੋਕਾਂ ਨੂੰ ਜਗਾਉਣਗੇ ਤਾਂ ਫਿਰ ਉਹ ਵੋਟਾਂ ਕਿਵੇਂ ਲੈਣਗੇ ਦੂਜਾ ਮੁੱਦਾ ਵੱਡਾ ਮੈਂ ਬਹੁਤ ਚਿਰ ਦਾ ਗੱਲ ਕਰਦਾ ਹਾਂ ਕਿ ਸਾਡਾ ਪਾਣੀ ਮੁੱਕ ਰਿਹਾ ਧਰਤੀ ਸਾਨੂੰ ਸਮਝ ਉਦੋਂ ਪੈਂਦੀ ਆ ਜ਼ਿੰਦਗੀ ਚ ਜਦੋਂ ਅਸੀਂ ਸਾਰਾ ਕੁਝ ਗਮਾ ਲੈਨੇ ਇਹ ਮੈਂ 13 ਚ ਕਿਹਾ ਅੱਜ ਇੱਕ ਵੀਡੀਓ ਪਾਈ ਸੀ ਮੈਂ ਪੰਜਾਬ ਦੇ ਲੋਕੋ ਸੰਭਲੋ ਪਾਣੀ ਮੁੱਕ ਚੱਲਿਆ ਲੋਕ ਕਹਿੰਦੇ ਕਿਵੇਂ ਮੁੱਕ ਜੂ ਪੰਜ ਪਾਣੀਆਂ ਦੀ ਧਰਤੀ ਐ ਮੈਂ ਕਿਹਾ ਬਾਈ ਨਲਕੇ ਸੁੱਕ ਗਏ 100 ਵਾਲਾ 200 ਵਾਲਾ 300 ਵਾਲਾ ਪਤਣ ਗਿਆ 500 ਤੇ ਆ ਗਈ ਤੇ ਮੈਂ ਨਹੀਂ ਕਹਿੰਦਾ ਦੁਨੀਆ ਭਰ ਦੀਆਂ ਏਜੰਸੀਆਂ ਨੇ ਇੱਥੇ ਖੋਜ ਕੀਤੀ ਐ ਪੰਜਾਬ ਦੀ ਕਿ 10 ਤੋਂ 15 ਸਾਲ ਦਾ ਪਾਣੀ ਐ ਸਿਰ ਪੰਜਾਬ ਕੋ ਪਰ ਉਹਦੋਂ ਅਸੀਂ ਕਿੱਧਰ ਜਾਵਾਂਗੇ ਨਾ ਸਾਡੇ ਕੋਲ ਧਰਤੀ 'ਤੇ ਹਟਾ ਲੋਹਾ ਨਾ ਕੋਲਾ ਨਾ ਕੋਈ ਹੋਰ ਖਣਿਜਾ ਵੀ ਕੱਢ ਲਾਂਗੇ ਕੱਲਾ ਪਾਣੀ ਹੈ ਦੱਸੋ ਕਿਹੜੀ ਸਰਕਾਰ ਦੇ ਏਜੰਡੇ ਤੇ ਆ ਚੋਣ ਮੈਨੀਫੈਸਟੋ ਦਾ ਹਿੱਸਾ ਇਹ ਗੱਲਾਂ ਹੁਣ ਮੈਨੂੰ ਨਾਲ ਦੇ ਕਹਿੰਦੇ ਨੇ ਕਿ ਇਹ ਗੱਲਾਂ ਨਾਲ ਲੋਕ ਵੋਟ ਨਹੀਂ ਪਾਉਂਦੇ ਪਰ ਵੋਟ ਗੱਲ ਕਿਹੜੀ ਨਾ ਪਾਉਂਦੇ ਆ ਘਾਤੇ ਦਾਣਾ ਲੋਕ ਵੋਟ ਪਾਈ ਜਾਂਦੇ ਨੇ ਕੀ ਆਪਾਂ ਪੰਜ ਪੀੜ੍ਹੀਆਂ ਮੈਂ ਦੇਖਦਾ ਇੱਕ ਬੰਦੇ ਦੀਆਂ ਪੰਜ ਪੀੜ੍ਹੀਆਂ ਇੱਕ ਬੰਦਾ ਦੇਖਦਾ ਦਾਦੇ ਨੂੰ ਦੇਖਦਾ ਪਿਓ ਨੂੰ ਦੇਖਦਾ ਫਿਰ ਆਪਣੀ ਜ਼ਿੰਦਗੀ ਫਿਰ ਆਪਣੇ ਜਵਾਕਾਂ ਦੀ ਫਿਰ ਅੱਗੇ ਦੇ ਹਾਲਾਤ ਸੁਧਰੇ ਪ੍ਰਬੰਧ ਸਹੀ ਹੋਇਆ ਸਾਡੀ ਤਾਂ ਹਾਲਾਤ ਹੀ ਇਹਦੇ ਬਣਾਤੇ ਤੁਸੀਂ ਦੇਖੋ ਲੀਡਰਾਂ ਦੀ ਸਮਝ ਦੇ ਵਿੱਚ ਉਹਨਾਂ ਦੇ ਦਿਮਾਗ ਦੇ ਵਿੱਚ ਸਾਡੀ ਕਿੰਨੀ ਔਕਾਤ ਆ ਸਾਨੂੰ ਕੀ ਸਮਝਦੇ ਆ ਆ ਦਾ ਬਿਆਨ ਆ ਕੱਲ ਦਾ ਸੁਣ ਲਿਓ ਕਹਿੰਦਾ दारू जी तो मर्जी पी लो पैसे जी तो मर्जी ले लो वोट सानू पा दो मेरा मतलब यही बकाऊ हां वो तो यही समझदा तो बकाऊ लोग ने उनू पूछण आला होवे बार-बार पिया लगया ਸਾਡੇ ਲੋਕਾਂ ਦਾ ਦਿੱਲੀ ਬੈਠਿਆਂ ਦਾ ਅੰਦੋਲਨ ਦੇ ਵਿੱਚ 7-700 ਜਾਨ ਗਮਾਈ ਐ ਸਾਲ ਪਰ ਲੋਕ ਅੜ ਕੇ ਬੈਠਿਆ ਮੋਦੀ ਦੀ ਉਹਨਾਂ ਨੂੰ ਤੁਹ ਕਰਾਂ ਤੁਸੀਂ ਉਧਰੋਂ ਪਹਿਲੇ ਲੋਨ ਤੇ ਵੋਟ ਮੈਨੂੰ ਪਾ ਦਿਓ ਹਾਲਾਤ ਦੇਖੋ ਕਿੱਧਰ ਨੂੰ ਜਾ ਰਹੇ ਆ ਇਹ ਹੁਣ ਤੇ ਇਹ ਝਾੜੂ ਵਾਲੇ ਵੀ ਕਹਿਣਦੇ ਆ ਮੈਂ ਪਹਿਲਾਂ ਵੀ ਸਵਾਰ ਰੱਖੇ ਸੀ ਮੈਂ ਕਿਹਾ ਤੁਸੀਂ ਕਹਿੰਦੇ ਸਾਫ ਸੁਥਰੀ ਰਾਜਨੀਤੀ ਕਰਾਂਗੇ ਚੰਗੇ ਇਮਾਨਦਾਰ ਬੰਦੇ ਲੈ ਕੇ ਆਵਾਂਗੇ ਆਮ ਘਰਾਂ ਦੇ ਜਵਾਕ ਹੋਣਗੇ ਜਿਹੜੀਆਂ ਰਕਸ਼ਾ ਵਾਲਿਆਂ ਨੂੰ ਟਿਕਟਾਂ ਦੇਵਾਂਗੇ 35 ਬੰਦੇ ਉਹ ਐ ਜਿਹੜੇ ਬੀਜੇਪੀ ਚੋਂ ਆਏ ਆ ਅਕਾਲੀ ਦਲ ਚੋਂ ਆਇਆ ਸੋਡੇ ਕੋਲੇ ਆ ਕੇ ਹੁਣ ਚੰਗੇ ਹੋਗੇ। ਤੋ ਫਿਰ ਬਦਲ ਲੈ। ਸਹੀ ਗੱਲ ਆ ਕੱਪੜੇ ਬਦਲ ਲੈ। ਸੋ ਗੱਲ ਸਾਰੇ ਸਾਨੂੰ ਐਵੇਂ ਇੱਕ ਮਣਕੇ ਦੇ ਵਿੱਚ ਪਸਾਰਿਆ। ਮੈਂ ਕਹਿ ਰਿਹਾ ਸੀਗਾ ਮਖਾ ਸਾਡੇ ਲੋਕਾਂ ਦੇ ਹਾਲਾਤ ਉਹ ਬਣੇ ਖੜੇ ਆ। ਮੂੰਹ ਚ ਕੋੜ ਕਰਲੀ ਵਾਲੀ ਗੱਲ ਆ। ਖਾਂਦੇ ਆ ਕੋੜੀਆ ਛੜਦੇ ਆ ਕਲੰਕੀ ਆ। ਅਸੀਂ ਹੁਣ ਜਾਈਏ ਤੇ ਜਾਈਏ ਕਿੱਧਰ ਨੂੰ? ਕੋਈ ਰਾਹ ਨਜ਼ਰ ਨਹੀਂ ਆਉਂਦਾ ਲੋਕਾਂ ਨੂੰ। ਇੱਕ ਪਾਸੇ ਖੂਬਾ ਦੂਜੇ ਪਾਸੇ ਖਾਤਾ। ਚਰਸ਼ ਕਰਕੇ ਜਿਹੜੇ ਵੱਡੇ अहम ਮੁੱਦੇ ਨੇ ਉਹਨਾਂ ਦੇ ਸਾਨੂੰ ਨਿਠ ਕੇ ਗੱਲ ਕਰਨ ਦੀ ਲੋੜ ਹੈ ਮੈਂ ਪਿੰਡਾਂ ਜਾਣਾ ਮੈਂ ਇੱਕ ਗੱਲ ਹਮੇਸ਼ਾ ਕਹਿਣਾ ਕਿ ਸਾਨੂੰ ਸਿਆਸੀ ਬਦਲਾਅ ਦੇ ਨਾਲ ਸਮਾਜਿਕ ਬਦਲਾਅ ਬੜਾ ਜ਼ਰੂਰੀ ਹੈ ਜੇ ਅਸੀਂ ਆਪਣੇ ਆਪ 'ਚ ਬਦਲਾਅ ਨਹੀਂ ਕਰਾਂਗੇ ਫਿਰ ਅਸੀਂ ਸਮਾਜ ਨੂੰ ਸੁਧਾਰ ਨਹੀਂ ਸਕਦੇ ਜਿੰਨੀਆਂ ਮਰਜ਼ੀ ਸਰਕਾਰਾਂ ਬਦਲ ਕੇ ਦੇਖ ਲਿਓ ਮੈਂ ਲਿਖ ਕੇ ਦੰਨਾ ਇਹ ਗੱਲ ਇਹ ਸਮਾਜ ਕਦੇ ਸੁਧਰ ਨਹੀਂ ਸਕਦਾ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਸੁਧਾਰਦੇ ਨਹੀਂ ਹੁਣ ਮੈਂ ਗੱਲ ਦੇਖਦਾ 25 30 ਕਿੱਲੇ ਬੰਦੇ ਕੋਲੇ ਪੈਲੀ ਹੁੰਦਾ ਪੈਲੀ ਹੁੰਦੀ ਹੈ ਪੈਨਸ਼ਨ ਬਣਾਈ ਬੈਠਾ ਹੁੰਦਾ ਗਰੀਬ ਬੰਦੇ ਦੀ ਪੈਨਸ਼ਨ ਨਹੀਂ ਹੁੰਦੀ 50 ਕਿੱਲੇ ਬੰਦੇ ਕੋਲ ਪੈਲੀ ਹੈ ਸਰਕਾਰੀ ਕਣਕ ਦੇ ਗੱਟੇ ਘਰੇ ਪਏ ਹੁੰਦੇ ਆ ਗਰੀਬ ਦੇ ਟਰੋਲ 'ਚ ਦੋ ਸਿਰ ਦਾਣੇ ਨਹੀਂ ਹੁੰਦੇ ਮੈਂ ਨਾਮਨਵਾਸ ਪਿੰਡ ਗਿਆ ਮੈਂ ਪੁੱਛਿਆ ਇਸ ਕੀ ਆ ਜੀ ਕਈ ਪਿੰਡਾਂ ਚਾਰ-ਚਾਰ ਸਵੇ ਆ ਮਟੱਲੇ ਵਾਲ ਪਿੰਡ ਗਿਆ ਸਹਣੇ ਦੇ ਕੋਲੇ ਸੰਸਕਾਰ ਸੀਗਾ ਕੇ ਬੰਦੇ ਦਾ ਮੈਂ ਗੱਡੀ ਖੜਾਈ ਰਾਹ ਦੇ ਉੱਤੇ ਸ਼ੜਕ ਦੇ ਪੁੱਛਿਆ ਕਿ ਮੁੰਡਾ ਜਾਂਦਾ ਸੀਗਾ ਮੈਂ ਬਾਈ ਫਲਾਣੇ ਦਾ ਇੱਥੇ ਮੌਤ ਹੋ ਗਈ ਸੰਸਕਾਰ ਅਸੀਂ ਜਾਣਾ ਕਿੱਥੇ ਜਿਆ ਕਹਿੰਦਾ ਬਾਈ ਕਿਹੜੇ ਸਵੇ ਮੈਂ ਕਿਹੜੇ ਮਤਲ ਕਹਿੰਦਾ ਬਾਈ ਦਾ ਸਵੇ ਆ ਢਿਲਮਾਂ ਦਾ ਅੱਡਾ ਮਾਨਾਂ ਦਾ ਅੱਡਾ ਸਿੱਧੂਆਂ ਦਾ ਅੱਡਾ ਧਾਲੀ ਦਾ ਅੱਡਾ ਮਜੀਬ ਸਿੰਘਾਂ ਦਾ ਅੱਡਾ ਰੁਦਾਸ ਸਿੰਘਾਂ ਦਾ ਅੱਡਾ ਗੁਰਦੁਆਰੇ ਅਸੀਂ ਬੰਦਲੇ ਸਵੇ ਮੜੀਆਂ ਅਸੀਂ ਬੰਦਲੇ ਗੱਲ ਕਰਦੇ ਆ ਸਿੱਖੀ ਦੀ ਐ ਨਾਂ ਦੇ ਸਿੱਖ ਰਹਿ ਗਏ ਬਈ ਗੁਰਦੁਆਰਾ ਚ ਮੱਥੇ ਟੇਕਣ ਵਾਲੇ ਸਿੱਖ ਰਹਿ ਗਏ ਲੰਗਰ ਲਾਉਣ ਵਾਲੇ ਰਹਿ ਗਏ ਖੰਡ ਪਾੜ ਪ੍ਰਕਾਸ਼ ਕਰਨ ਵਾਲੇ ਰਹਿ ਗਏ ਸਿੱਖੀ ਕਹਿੰਦੀ ਕੀ ਐ ਇਹ ਤਾਂ ਬਹੁਤ ਦੂਰ ਦੀਆਂ ਗੱਲਾਂ ਹੋ ਗਈਆਂ ਦੱਸੋ ਸਿੱਖੀ ਕਹਿੰਦੀ ਕਹੀ ਸਾਡੇ ਨਾ ਗੁਰੂਆਂ ਨੇ ਆ ਸਾਨੂੰ ਸਾਰਿਆਂ ਨੂੰ ਇਕੱਠੇ ਕੀਤਾ ਮਾਨਸ ਜਾਤ ਸਭੇ ਇੱਕ ਪਹਿਚਾਨ ਮੋਦੀ ਗੱਲ ਕੀਤੀ ਸਭ ਨੂੰ ਗੱਲ ਲਾਇਆ ਜਾਤਾ ਪਾਤਾ ਨੂੰ ਉੱਚੀ-ਨੀਚੀ ਨੂੰ ਖਤਮ ਕਰਕੇ ਸਾਡੇ ਚ ਇਹ ਬਖਰੇਵੇਂ ਦੂਰ ਕੀਤੇ ਪਰ ਅਸੀਂ ਅੱਜ ਵੀ ਉੱਥੇ ਹੀ ਖੜੇ ਆ ਮਕਾਤਾ ਸਾਧ ਜਹੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਬੈਠਾ ਮੈਂ ਉਹਨਾਂ ਨੇ ਇੱਕ ਦਿਨ ਕਿਹਾ ਸੀ ਮਖਾ ਜੀ ਔਕਾਤ ਦਾ ਸਾਧ ਤੋਂ ਫਰਮਾਨ ਜਾਰੀ ਕਰੋ ਕਿ ਹਰ ਪਿੰਡ 'ਚ ਇੱਕ ਗੁਰਦੁਆਰਾ ਇੱਕ ਸਿਵੇ ਹੋਣਗੇ ਅੱਠ ਦੇ ਵਿੱਚ ਮੇਰੇ ਬੇਬੇ ਸਰਪੰਚ ਬਣੀ ਸਾਡੇ ਵੀ ਦੋ ਸਿਵੇ ਸੀ ਅੱਡੋ-ਅੱਡੀ ਬੰਦਾ ਫੋਕਦੇ ਸੀ ਕੱਟ ਕੀਤਾ ਗੁਰਦੁਆਰੇ ਲੋਕਾਂ ਨੇ ਵਿਰੋਧ ਵੀ ਕੀਤਾ ਕਿ ਐਵੇਂ ਕਿਵੇਂ ਹੋ ਇਹ ਸਦੀਆਂ ਤੋਂ ਤਰਿਆ ਆਉਂਦਾ ਉਹ ਮਖਰੀ ਤਾਂ ਤੋੜ ਗਏ ਸੀ ਗੁਰੂ ਦਾ ਸਾਡੇ ਉਦੋਂ ਬਾਅਦ ਸਾਡੇ 'ਚ ਇਹ ਲਾਮਤਾਂ ਆਈਆਂ ਨੇ ਚਲੋ ਮੈਂ ਇੱਕ ਕਰਤੇ ਤੇ ਇੱਕੋ ਹੀ ਗੱਲ ਕਹੀ ਮੈਂ ਘੱਟੋ-ਘੱਟੀ ਜਾਉਂਦੇ ਜੀ ਤਾਂ ਨਹੀਂ ਇਕੱਠੇ ਹੋ ਸਕਦੇ ਯਾਰ ਮਰ ਕੇ ਤਾਂ ਇਕੱਠੇ ਹੋ